रोकिंग बेनिफिट दोस्तों मैं डॉक्टर रेशम सिंह फिरोजपुर तो पंजाब अज अर्जसी पहुंचे हैं बहुत ही अमेजिंग रिजल्ट के नाल विलेज बीले वाला डिस्ट्रिक्ट फरीदकोट तहसील सादिक आज तो 2 मंथ पहले डॉक्टर शमशेर सिंह जी ने कृषन सर जी नु जो प्लस का प्रोडक्ट प्रोवाइड करवाया सी आज उन्ना पूछते हैं ਵੀ ਉਹਨਾਂ ਨੂੰ ਬੈਨੀਫਿਟ ਪਲੱਸ ਦਾ ਪ੍ਰੋਡਕਟ ਖਾਣ ਨਾਲ ਕੀ ਕੀ ਬੈਨੀਫਿਟ ਹੋਏ ਹਾਂਜੀ ਕ੍ਰਿਸ਼ਨ ਜੀ ਪਹਿਲਾਂ ਤਾਂ ਮੈਂ ਬੈਨੀਫਿਟ ਸਰ ਦਾ ਧੰਨਵਾਦ ਕਰਦਾ ਔਰ ਮੈਂ ਮੈਂ ਕੈਂਸਰ ਦੀ ਬਿਮਾਰੀ ਸੀ ਔਰ ਮੇਰੇ ਐ ਜਗ੍ਹਾ ਤੇ ਗੰਡਾ ਸੀ ਗਿਆ ਦੋ ਗੰਡਾ ਸੀ ਗਿਆ ਤੇ ਉਹ ਗੰਡਾ ਨਾਲ ਗੰਡਾ ਆਪਰੇਸ਼ਨ ਹੋ ਗਿਆ ਤੇ ਇੱਕ ਗੰਡ ਫੇਰ ਹੈਗੀ ਉਹ ਗੰਡ ਮਤਲਬ ਕੋਈ ਮੋੜਾ ਜਾਣ ਨਹੀਂ ਰਹੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਇਹ ਪ੍ਰੋਡਕਟ ਸ਼ੁਰੂ ਕੀਤਾ ਤੇ ਡੇਢ ਮਹੀਨੇ ਬਾਅਦ ਮੈਨੂੰ ਇਸ ਪ੍ਰੋਡਕਟ ਨੇ ਰਿਜ਼ਲਟ ਦੇ ਦਿੱਤਾ ਜਿਹੜੀ ਮੇਰੀ ਗੰਡ ਸੀ ਉਹ ਬਿਲਕੁਲ ਜਿਵੇਂ ਠੀਕ ਹੈ ਮੈਂ ਦਵਾਈ ਹੁਣ ਕੋਈ ਨਹੀਂ ਖਾ ਰਿਹਾ ਪਰ ਇਹ ਪ੍ਰੋਡਕਟ ਮੈਂ ਜਰੂਰ ਵਰਤ ਰਿਹਾ ਧੰਨਵਾਦ ਜੀ ਤੁਹਾਡਾ